ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਜਿਸ ਤਰ੍ਹਾਂ ਕਿ ਗੱਲ ਕਰ ਦਿਹਾਤੀ ਪਟਿਆਲਾ ਦੀ ਪਟਿਆਲਾ ਦੇ ਵਿੱਚ ਇਲੈਕਸ਼ਨ ਦਾ ਵੋਟਾਂ ਦਾ ਜੋ ਦੌਰ ਚੱਲ ਰਿਹਾ ਹੈ ਜਿਸ ਤਰ੍ਹਾਂ ਕਿ ਗੱਲ ਕਰ ਲਈਏ ਆਮ ਆਦਮੀ ਪਾਰਟੀ ਤੋਂ ਬ੍ਰਹਮਿੰਦਰ जी ਸੋ ਤੋਂ ਅਕਾਲੀ ਦਲ ਤੋਂ ਜੋ ਦਿਹਾਤੀ ਤੇ ਸਾਡੇ ਬਿੱਟੂ ਚੱਠਾ ਜੀ ਸੋ ਉਹਨਾਂ ਦੇ ਸਮਰਥਕਾਂ ਨਾਲ ਗੱਲ ਕਰਾਂਗੇ ਜੋ ਡੋਰ ਟੂ ਡੋਰ ਕੈਂਪੇਨ ਤ੍ਰਿਪੜੀ ਦੇ ਵਿੱਚ ਕੈਂਪੇਨ ਕਰ ਰਹੇ ਨੇ ਸੋ ਸਾਡੇ ਨਾਲ ਮਾਲਵਿੰਦਰ ਸਿੰਘ ਜੀ ਮਾਲੀ ਮੌਜੂਦ ਨੇ ਕਿ ਸਸਿਕਾਲ ਜੀ ਮਾਲਵਿੰਦਰ ਸਿੰਘ ਜੀ ਕੀ ਕਹੋਗੇ ਤੁਸੀਂ ਪੰਜਾਬ ਟੀਵੀ ਖਬਰ ਤੇ ਜੋ ਜੋ ਬਿੱਟੂ ਚੱਠਾ ਜੀ ਵੱਲੋਂ ਤ੍ਰਿਪੜੀ ਦੇ ਵਿੱਚ ਸਮਰਥਨ ਦਿੱਤਾ ਜਾ ਰਿਹਾ ਹੈ ਡੋਰ ਟੂ ਡੋਰ ਦੇ ਵਿੱਚ ਕੀ ਕਹਿਣਾ ਚਾਹੋ ਦੇਖ ਲਓ ਜੀ ਮੈਂ ਤਾਂ ਜਦੋਂ ਦਾ ਇਤਾਂ ਦਾ ਨਜ਼ਾਰਾ ਸ਼੍ਰੋਮਣੀ अकाली ਦਲ ਦੇ ਹੱਕ मैं ਮੈਂ अपनी ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਸੱਚ ਜਾਣਿਓ ਮਤਲਬ ਜਿੰਨਾ ਸਮਰਥਨ ਪੂਰੇ ਤ੍ਰਿਪੜੀ ਬਾਜ਼ਾਰ ਦਾ ਇਸ ਇਲੈਕਸ਼ਨ ਚ ਬਿੱਟੂ ਚੱਠਾ ਜੀ ਦੇ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੇ ਉਮੀਦਵਾਰ ਦੇ ਹੱਕ ਚ ਪੂਰੇ ਬਾਵਲਪੁਰ ਸਮਾਜ ਨੇ ਦਿੱਤਾ ਹੈ ਇਹ ਇਹ ਜਿਹੜਾ ਤਾਂ ਹੀ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ डिस्पेंसरी बनाई है, ਹਸਪੀਟਲ बनाया, ਬਹਾਉਲਪੁਰ समाज ਲਈ ਮੈਰਿਜ पैलेस बनाया, ਇਹ ਇਹਨਾਂ ਦੀ ਡਿਮਾਂਡ ਸੀ ਉਹ ਸ਼ਰੋਮਣੀ ਅਕਾਲੀ ਦਲ ਨੇ ਪੂਰੀ ਕੀਤੀ ਔਰ ਅੱਜ ਜਿਹੜਾ ਬਿੱਟੂ ਚੱਠਾ ਦੇ ਹੱਕ 'ਚ ਹਿੰਦੂ ਸਿੱਖ ਇਕਤਾ ਦਾ ਜਿਹੜਾ ਸਬੂਤ ਦਿੰਦੇ ਹੋਏ ਪੂਰੇ ਬਹਾਉਲਪੁਰ ਸਮਾਜ ਨੇ ਪੂਰੇ ਤ੍ਰਿਪੜੀ ਨੇ ਇਹਦਾ ਸਮਰਥਨ ਕੀਤਾ ਔਰ ਇਹ ਬੜੀ ਜਿਆਦਾ ਖੁਸ਼ੀ ਦੀ ਗੱਲ ਹੈ ਤੁਸੀਂ ਦੇਖੋਗੇ ਆਉਣ ਵਾਲੇ ਚੰਦ ਦਿਨਾਂ ਦੇ ਬਾਅਦ ਪੂਰੇ ਬੜਿਆਲੇ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ ਜਿੱਤੂਗਾ ਜਿੱਤੂਗਾ ਸੋ ਕੀ ਕਹੋਗੇ ਜੋ ਤੁਸੀਂ ਦੇਖ ਰਹੇ ਹੋ ਤ੍ਰਿਪੜੀ ਦੇ ਵਿੱਚ ਬਿੱਟੂ ਚੱਠਾ ਜੀ ਹੋ ਗਿਆ ਇੱਕ ਸਾਈਡ ਤੇ ਇੱਕ ਸਾਈਡ ਤੇ ਕਾਂਗਰਸ ਪਾਰਟੀ ਹੋ ਗਈ ਇੱਕ ਸਾਈਡ ਤੇ ਇੱਕ ਆਜ਼ਾਦ ਦਿਹਾਤੀ ਤੋਂ ਚੱਲ ਰਹੇ ਸੀ ਇਹ ਤੁਸੀਂ ਇੱਕੋ ਤ੍ਰਿਪੜੀ ਦੇ ਵਿੱਚ ਇੱਕੋ ਦਿਨ ਸੇਮ ਕਰ ਰਹੇ ਹੋ ਦੇਖੋ ਤੁਸੀਂ ਰੈਲੀ ਉਹਨਾਂ ਦੀ ਇਹ ਇਹ ਦੇਖੋ ਇਹ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਹ ਕੋਇਨਸੀਡੈਂਟ ਹੈ ਮੇਰੇ ਜੋ ਮੇਰੀ ਸੋਚਣੀ ਹੈ ਮੈਨੂੰ ਐ ਲੱਗਦਾ ਵੀ ਉਹਨਾਂ ਨੇ ਸ਼ਨੀਵਾਰ ਦਾ ਫਾਇਦਾ ਲਿਆ तो ਇਹ ਤਵਰ ਬਾਜ਼ਾਰ ਬੰਦ ਹੁੰਦਾ ਆਹੀ ਇੱਕ ਸ਼ਨੀਵਾਰ ਬਚਦਾ ਸੀ ਜਿਹਦੇ ਚ ਦੁਕਾਨਾਂ ਖੁੱਲੀਆਂ ਮਿਲਦੀਆਂ ਨੇ है ਕੁਲਾ ਮਿਲਦਾ ਜਿਹਦੇ ਚ ਆਪਣੀ ਜਿਹੜੀ ਅਪੀਲ ਆ ਕੀਤੀ बाकी ਸਕਦੀ ਸੀ ਉਹਦੇ ਕਾਰਨ ਸਾਰੇ ਜਿਹੜੇ ਬਾਕੀ ਥੜੇ ਵੀ ਉਹ ਇੱਥੇ ਬਾਜ਼ਾਰ ਚ ਘੁੰਮਦੇ ਨਜ਼ਰ ਆਉਂਦੇ ਆ ਪਰ ਸਾਨੂੰ ਜਿਹੜਾ ਸਮਰਥਨ ਮਿਲਿਆ ਤੁਸੀਂ ਮਹਿਸੂਸ ਕਰੋਗੇ ਬਾਕੀ ਥੜੇ ਵੀ ਇੱਥੇ ਕੁਦਰਤੀ ਮੌਜੂਦ ਹੈ ਉਹਨਾਂ ਦੇ ਮੁਕਾਬਲੇ ਸਾਡਾ ਕੰਪੈਰੀਸ਼ਨ ਵੀ ਦੇਖਣ ਨੂੰ ਮਿਲ ਰਿਹਾ ਜਿੰਨਾ ਸਵਾਗਤ ਜਿੰਨੇ ਲੱਡੂ ਜਿੰਨੇ मैडम ਬਲਜਿੰਦਰ ਕੌਰ चटा ਦਾ ਹੋਇਆ ਇਹ ਅੱਜ ਤੱਕ ਇਤਿਹਾਸ ਚ ਸਿਆਸਤ ਦੇ ਇਤਿਹਾਸ ਚ ਤ੍ਰਿਪੜੀ ਚ काजू ਹੋਇਆ ਕਿਸੇ ਨੇ ਕਾਜੂ ਕਿਸੇ ਨੇ ਲੱਡੂ ਕਿਸੇ ਨੇ ਬਰਫੀ ਕਿਸੇ ਨੇ ਪੇਸਟਰੀਆਂ ਕਿਸੇ ਨੇ ਪੈਟੀਆਂ ਸਾਰੇ ਬਾਜ਼ਾਰ ਨੇ ਸਵਾਗਤ ਕੀਤਾ ਬੀਬੀਆਂ ਭੈਣਾ ਪੂਰਾ ਇੱਕ ਪਰਿਵਾਰ ਦੀ ਤਰ੍ਹਾਂ ਜਿਵੇਂ ਇੱਕ ਪਰਿਵਾਰ ਚੱਲ ਰਿਹਾ ਹੈ ਬੜੇ ਨਿਮਰਤਾ ਨਾਲ ਬੜੇ ਪਿਆਰ ਨਾਲ ਬੜਾ ਸਤਿਕਾਰ ਮਿਲਿਆ ਇਹ ਵਾਕਿਆ ਹੀ ਇਹਨਾਂ ਦਾ ਸ਼ੁਕਰ ਹੈ ਤ੍ਰਿਪੜੀ ਬਾਜ਼ਾਰ ਨੇ ਫੈਸਲਾ ਕੀਤਾ ਹੈ ਅਸੀਂ ਤਹਿਦ ਲੋਤ ਧਨਵਾਦੀ ਵੀ ਆ ਉਹਨਾਂ ਦੇ ਪੂਰੇ ਜਿੰਨੇ ਵੀ ਐਮਸੀ ਗੇਰ ਆ ਸੁਭਾਸ਼ ਜੀ ਹੈ ਗੇਰਾ ਪਲਾਈ ਵਾਲੇ ਨੇ ਜਾਂ ਬਾਕੀ ਰਾਮਾਨੰਦ ਮੱਕੜ ਜੀ ਹੁਣੀ ਪੂਰਾ ਜਿਹੜਾ ਬਾਉਲਪੁਰ ਸਮਾਜ ਹੈ ਅੱਜ ਅਕਾਲੀ ਦਲ ਵੀ ਪੂਰਾ ਪੂਰੇ ਉਹਨਾਂ ਦੇ ਸਾਥੀ ਐਮਸੀ ਪੂਰੇ ਵਰਕਿੰਗ ਕਮੇਟੀ ਜਿੰਨੇ ਵੀ ਸਾਰੇ ਨੇ ਉਹ ਸਾਰੇ ਅੱਜ ਬਿੱਟੂ ਚੱਠਾ ਦੇ ਅੱਖ ਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਸੋ ਧੰਨਵਾਦੀ ਹੋ ਸੋ ਸਾਡੇ ਨਾਲ ਸਪੋਰਟਰ ਤੇ ਵੋਟਰ ਸਾਡੇ ਨਾਲ ਅਸੀਂ ਗੱਲਬਾਤ ਬਿੱਟੂ ਚੱਠਾ ਜੀ ਦੇ ਸਮਰਥਨ ਮਿਲ ਰਿਹਾ ਵਾਹਲਪੁਰ ਸਮਾਜ ਵੱਲੋਂ ਸੋ ਕੀ ਕਹਿਣਾ ਚਾਹੁੰਦਾ ਮੈਂ ਸਮਝਦਾ ਆ ਕਿ ਬਿੱਟੂ ਚੱਠਾ ਇੱਕ ਜਿਹੇ ਆ ਨਾਮ ਹੈ ਜਿਹੜਾ ਨਿਕਨੇਮ ਬਿੱਟੂ ਹੈ ਉਹ ਇੰਨਾ ਆਪਣਾ ਪੰਨਾ ਵਾਲਾ ਨਾਮ ਲੱਗਦਾ ਹੈ ਕਿ ਪਤਾ ਲੱਗਦਾ ਵੀ ਇਹ ਸਾਡੇ ਆਪਣੇ ਪਰਿਵਾਰਾਂ ਦੇ ਵਿੱਚੋਂ ਇੱਕ ਬਿੱਟੂ ਹੈ ਇਹ ਸਾਨੂੰ ਇੰਨਾ ਇਹਨਾਂ ਤੋਂ ਸਮਰਥਨ ਮਿਲ ਰਿਹਾ ਹੈ ਹਰ ਇੱਕ ਵਰਗ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਾਨੂੰ ਦੱਸਦੇ ਨੇ ਕਿ ਆਪਾਂ ਹਿੰਦੂ ਸਿੱਖ ਭਾਈਚਾਰੇ ਸਾਂਝ ਬਣਾ ਕੇ ਰੱਖਣੀ ਹੈ। ਸੋ ਉਸ ਭਾਈਚਾਰੇ ਸਾਂਝ ਦੇ ਉੱਤੇ ਹੀ ਸਾਨੂੰ ਇਹ ਸਾਰੀ ਤ੍ਰਿਪੜੀ ਦੇ ਵਿੱਚੋਂ ਕਿ बहुत ਸ਼ਹਿਰ ਦੇ ਵਿੱਚੋਂ ਬਹੁਤ ਸਮਰਥਨ ਦਿਹਾਤੀ ਦੇ ਵਿੱਚੋਂ ਸਮਰਥਨ ਮਿਲ ਰਿਹਾ ਬਿੱਟੂ ਛੱਟੇ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰ ਇੱਕ ਬੱਚਾ-ਬੱਚਾ, ਹਰ ਇੱਕ ਭੈਣ, ਹਰ ਇੱਕ ਵੀਰ, ਹਰ ਇੱਕ ਬਜ਼ੁਰਗ, ਹਰ ਇੱਕ ਮਾਤਾ ਉਹ ਨਾਲ ਜੁੜ ਕੇ ਬਿੱਟੂ ਛੱਟਾ ਜਿੰਦਾਬਾਦ ਦੇ ਨਾਰੇ ਵੀ ਦੇ ਰਹੇ ਆ ਠੀਕ ਹੈ ਧੰਨਵਾਦ ਸੋਪਾ ਜੀ ਕੀ ਕਹੋਗੇ ਜੋ ਬਿੱਟੂ ਚੱਟਾਈ ਦੇ ਸਮਰਥਕ ਦੇ ਤੌਰ ਤੇ 500 ਰੁਪਏ ਵਾਲੇ ਪੇੜ ਆਏ ਹੋਏ सारे ਦੇ ਮੋਟਰਸਾਈਕਲਾਂ 'ਚ ਤੇਲ ਪਿਆ ਸਾਡਾ ਪ੍ਰੋਗਰਾਮ ਦੇਖ ਕੇ ਨਾਲ ਦੀ ਨਾਲ ਪ੍ਰੋਗਰਾਮ ਬਣਾਇਆ ਸਾਰਿਆਂ ਨੇ ਵੀ ਆਜੋ ਬਾਜ਼ਾਰ 'ਚ ਉਹ ਸਭ ਪੇਡ ਹੈ ਇਹ ਤੁਹਾਨੂੰ ਕੀ ਲੱਗਦਾ ਸੀਗਾ ਇਹ ਰਣਨੀਤੀ ਹੈ ਜੋ ਮਤਲਬ ਕਾਂਗਰਸ ਦੀ ਵੀ ਰੈਲੀ ਅੱਜ ਸੋ ਆਮ ਆਦਮੀ ਜੀ ਆਪਣਾ ਕਰਕੇ ਦੇਖ ਲੈਣ ਕੱਲ ਨੂੰ ਆਣ ਕੱਲ ਨੂੰ ਆਣ ਸਾਡੇ ਤੋਂ ਬਾਅਦ ਆ ਅਸੀਂ ਸਮਝਦੇ ਆ ਉਹ ਪੇੜ ਵਰਕਰ ਨਾਲ ਲੈ ਕੇ ਆਏ ਆ ਸਾਡੇ ਕੋਲ ਤ੍ਰਿਪੜੀ ਦਾ ਬਛੰਦਾ ਵੀ ਚਾਹੇ मौत ਬੰਦੇ ਨੇ ਗੇਰਾ ਸਾਹ ਵਰੀ ਹੋ ਗਏ ਸਾਡਾ ਚੈਲੰਜ ਹੈ ਕੱਲ ਨੂੰ ਇੱਥੇ ਕਰਕੇ ਦੇਖਣ ਕੱਲ ਨੂੰ ਆਪਣੇ ਆਪਣੇ ਕੱਢਣ ਟਾਈਮ ਨਾਲ ਜਿਹੜੇ ਇੱਥੇ ਦੇ ਮੇਨ ਵਸਿੰਦੇ ਨੇ ਅਤੀਤੀ 40 40 ਸਾਲ ਤੋਂ ਰਹੇ ਨੇ ਉਹੀ ਇੱਥੇ ਡੋਰ ਪੀ ਡੋਰ ਕਰ ਰਹੇ ਨੇ ਤ੍ਰਪੜੀ ਦਾ ਅੱਜ ਟੁੱਟ ਕੇ ਬੋਪਰੀਆ ਬਲਾਦਰੀ ਦੇਖ ਕੇ ਸੋ ਸਾਡੇ ਨਾਲ ਸਮਰਥਕ ਵੀ ਸੀਗੇ ਸੋ ਇਹਨਾਂ ਨਾਲ ਗੱਲ ਕਰਾਂਗੇ ਸੋ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਿੱਟੂ ਚੱਠਾ ਦੇ ਸਮਰਥਨ ਦੇ ਤੌਰ ਤੇ ਆਏ ਹੋ ਤ੍ਰਿਪੜੀ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਦੇਖੋ ਤ੍ਰਿਪੜੀ ਚ ਕੋਈ ਵਿਕਾਸ ਨਹੀਂ ਹੋਇਆ ਆਪਾਂ ਇੱਧਰ ਸਾਰੀ ਬਜਰੀ ਬਜਰੀ ਹੈ ਰੋਜ਼ ਬੱਚੇ ਡਿੱਗਦੇ ਨੇ ਐਕਸੀਡੈਂਟ ਹੁੰਦੇ ਨੇ ਤੇ ਅਸੀਂ ਚਾਹਦੇ ਆ ਕਿ ਕੋਈ ਵਿਕਾਸ ਹੋਏ ਤੇ ਹੁਣ ਵਿਸ਼ਵਾਸ ਹੈਗਾ ਬਿੱਟੂ ਚੱਟਾ ਅੰਕਲ ਤੇ ਤੇ ਜ਼ਰੂਰ ਹੋਊਗਾ ਉਹਨੂੰ ਲੈ ਕੇ ਆਵਾਂਗੇ ਆਪਾਂ ਤੇ ਆਪਾਂ ਰੋਟ ਤੇ टाउन ਟਾਊਨ ਦੇ ਵਿੱਚ ਜੋ ने ਨੇ ਸੋ ਬਿੱਟੂ जी ਜੀ ਇਹਨਾਂ भी ਗੱਲਬਾਤ ਵੀ ਕਰਾਵਾਂਗੇ ਹਾਂ ਬਿੱਟੂ जी ਬਿੱਟੂ ਜੀ ਨਾਲ ਹੋ ਜੀ ਹਾਂ ਸਸੀ ਗਾ ਜੀ ਬਿੱਟੂ ਜੀ ਪੰਜਾਬ ਟੀਵੀ ਖਬਰ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਤੁਹਾਨੂੰ ਪਰਮਾ ਹੰਗਾਰਾ ਮਿਲ ਰਿਹਾ ਤ੍ਰਿਪੜੀ ਦੇ ਵਿੱਚ ਕੀ ਕਹਿਣਾ ਚਾਹੋਗੇ ਬਹਾਲਪੁਰ ਸਮਾਜ ਨੂੰ ਕਿਉਂਕਿ ਜਿਹੜਾ ਸਮਾਜ ਹੁੰਦਾ ਹੈ ਪੰਜਾਬ ਇੱਕ ਐਸਾ ਚੀਜ਼ ਹੈ ਹਰ ਇੱਕ ਦੀ ਜਿਹੜੀ ਹੈ ਉਹ ਪੰਜਾਬ ਇੱਕ ਪਰਿਵਾਰ ਹੈ ਔਰ ਪਹਿਲੀ ਵਾਰੀ ਹੋਇਆ ਹੈ ਕਿ ਇਹ ਮਹਿਸੂਸ ਲੋਕ ਕਰ ਰਹੇ ਕਿ ਅਸੀਂ ਆਪ ਐਮਐਲਏ ਬਣ ਰਹੇ ਹਾਂ ਕਿਉਂਕਿ ਪਹਿਲੀ ਵਾਰੀ ਜਿਹੜੀ ਟਿਕਟੋਕ ਆਪਣੇ ਆਪ ਨੂੰ ਮਿਲੀ ਹੈ ਮਿਲੀ ਹੈ ਇਸ ਕਰਕੇ ਮੈਂ ਧੰਨਵਾਦ ਨਹੀਂ ਨਾ ਕਰ ਸਕਦਾ ਲੋਕੀ ਜਿਵੇਂ ਸੜਕਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਨਿਕਲ ਕੇ ਇੱਕ ਇੱਕ ਪਲ ਦੀ ਮਤਲਬ ਉਡੀਕ ਕਰ ਰਹੇ ਨੇ ਕਿਉਂਕਿ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਬਾਬੂਪਰੀਆ ਪਹਿਲਾਂ ਸੇ ਡਵਲ ਰੋਡ ਤਸ਼ਮੀਰੀਆ ਗੁਰਦਰ ਤੋਂ ਲੈ ਕੇ ਇਹ ਕੀਤਾ ਹੁਕਮਾਂ ਨੂੰ ਔਰ ਦੂਜੇ ਪਾਸੇ ਉਹ ਗੁੰਡਾ ਜਿਨੇ ਮੰਤਰੀ ਨੇ ਇੱਥੇ ਉਹਦੇ ਬਾਂਗੇ ਛੱਡਿਆ ਹੋਇਆ ਸੀ ਜਿਨੇ ਤ੍ਰਿਪੜੀ ਦਾ ਨਾਸ ਕੀਤਾ ਕੁੱਟ-ਕੁੱਟ ਕੇ ਲੋਕਾਂ ਤੋਂ ਪੈਸੇ ਲੈਣ ਨੂੰ ਲੋਕ ਨੂੰ ਸਾਫ ਕਰਨਾ ਚਾਹੁੰਦੇ ਨੇ ਸੋ ਕੀ ਕਹੋਗੇ ਜੋ ਆਪ ਜੀ ਦੇ 20 ਤਰੀਕ ਤੋਂ ਬਾਅਦ ਜੋ ਵੋਟਾਂ ਪੈਣਗੀਆਂ 10 ਤਰੀਕ ਨੂੰ ਰਿਜ਼ਲਟ ਆਊਗਾ ਆਪ ਜੀ ਦੇ ਜਿੱਤਣ ਤੋਂ ਬਾਅਦ ਕੀ ਉਨ੍ਹਾਂ ਵਾਸਤੇ ਰੁਜ਼ਗਾਰ ਮੇਰਾ ਮੁੱਖ ਝੰਡਾ ਹੈ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਜਿਹੜੇ ਉਹਦੇ ਕਾਨੂੰਨਾਂ ਦੇ ਵਿੱਚ ਹਿੱਸਾ ਪਾਣ ਵਾਸਤੇ ਮੇਰਾ ਮੁੱਖ ਝੰਡਾ ਇਹਨਾਂ ਲੋਕਾਂ ਦੀ ਜਿਹੜੀਆਂ ਸੜਕਾਂ ਦੀ ਸਮੱਸਿਆ ਹੈ ਜਿਹੜੀ ਇਹਨਾਂ ਲੋਕਾਂ ਦੀ ਹਸਪਤਾਲਾਂ ਦੀ ਸਮੱਸਿਆ ਹੈ ਜਿਹੜੀ ਹਸਪਤਾਲ ਦੀ ਇਹ ਮੇਰੇ ਮੁੱਖ ਝੰਡੇ ਹੋ ਧੰਨਵਾਦ ਧੰਨਵਾਦੀ ਸੋ ਇਹ ਸਨ ਸਾਡੇ ਨਾਲ ਬਿੱਟੂ ਚੱਠਾ ਜੀ ਜੋ ਸ਼੍ਰੋਮੇ ਕਾਲੀ ਹਲ ਤੋਂ ਜੋ ਤੁਸੀਂ ਬਿੱਟੂ ਚੱਠਾ ਜੀ ਦੇ ਸਦਨ ਦੇ ਵਿੱਚ ਤ੍ਰਿਪੜੀ ਅੱਜ ਅਸੀਂ ਬਾਲਪ੍ਰੀਜ਼ ਮਾਜ ਨੂੰ ਇਹ ਕਹਣਾ ਚਾਹਾਂਗੇ ਸਰ ਬਿੱਟੂ ਚੱਟਾ ਨੂੰ ਸਪੋਰਟ ਕਰੋ ਉਹਨਾਂ ਨੂੰ करो ਕਰੋ ਉਸ ਦਾ ਇੱਕ ਰੀਜ਼ਨ ਹੈ ਜੀ ਬਿੱਟੂ ਚੱਟਾ ਜੀ ਬਹੁਤ ਚੰਗੀ ਸੋਚ ਦੇ ਮਾਲਕ ਨੇ ਅਸੀਂ ਉਸ ਸੋਚ उस ਲੈ ਕੇ ਉਸ ਚੰਗੀ ਸੋਚ ਨੂੰ ਲੈ ਕੇ ਇੱਕ ਚੰਗੇ ਵਿਜ਼ਨ ਨੂੰ ਲੈ ਕੇ ਅਸੀਂ ਉਹਨਾਂ ਦੇ ਨਾਲ ਚੱਲ ਰਹੇ ਹਾਂ ਸਾਡੇ ਪਰਿਵਾਰ ਪਹਿਲਾਂ ਕਾਂਗਰਸੀ ਸੀਗੇ ਜੀ ਅਸੀਂ ਬਟ ਸਾਨੂੰ ਕੁਝ ਮਿਲਿਆ ਨਹੀਂ ਅਸੀਂ ਇਸ ਲਈ ਇਸ ਵਾਰੀ ਚੇਂਜ ਜਾਂਦੇ ਆ ਜਿੱਥੇ ਅਸੀਂ ਜਸਪਾਲ ਸਿੰਘ ਬਿੱਟੂ ਝੱਟਾ ਇਹਨੂੰ ਨਾਲ ਖੜੇ ਆ ਤੇ ਉਹਨਾਂ ਦੇ ਨਾਲ ਰਾਂਗੇ ਉਹਨਾਂ ਨੂੰ ਵੋਟ ਕਰਾਂਗੇ ਜਸਪਾਲ ਸਿੰਘ ਬਿੱਟੂ ਝੱਟਾ ਜਿੰਦਾਬਾਦ ਜੇ ਤੁਸੀਂ ਨੂੰ ਅਸੀਂ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਧ ਤੋਂ ਵੱਧ ਅਪ ਲੀਡ ਦੇਣੀ ਆ ਪਿਛਲੇ 5 ਸਾਲ ਇੱਕ ਤਰ੍ਹਾਂ ਦਾ ਸਨਿਆਸ ਹੀ ਹੋ ਗਿਆ ਆਪਾਂ ਬ੍ਰਹਮਿੰਦਰਾ ਜੀ ਨੂੰ ਵੋਟ ਪਾ ਕੇ ਉਹਨਾਂ ਨੇ 5 ਸਾਲ ਤ੍ਰਿਪੜ ਦੇ ਨਾਮ ਤੇ ਕਮਿਸ਼ਨਾਂ ਜੋ ਹਲਕੀ ਤੋਂ ਹਲਕੀ ਕੁਆਲਿਟੀ ਹੋ ਸਕਦੀ ਹੈ ਉਹ ਜ ਮਟੀਰੀਅਲ ਲਵਾ ਕੇ ਤ੍ਰਿਪੜ ਦੇ ਲੋਕਾਂ ਨਾਲ ਇੱਕ ਮਜ਼ਾਕ ਕੀਤਾ ਹੈ ਹੋਰ ਕੁਝ ਨਹੀਂ ਹੈ ਹੁਣ ਸਾਡੇ ਲੀਡਰਸ਼ਿਪ ਵਿੱਚ ਸਾਡੇ ਸਾਬਕਾ ਐਮ ਸੀ ਜੀ ਮੋਹਨ ਜੀ ਆਸੀ ਉਹਨਾਂ ਦੀ ਟੀਮ ਦੇ ਨਾਲ ਜੁਆਇਨ ਕੀਤਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਇਹਨਾਂ ਨੇ ਪਹਿਲੀ ਬਹੁਤ ਕੰਮ ਕੀਤੇ ਨੇ ਤ੍ਰਿਪੜ ਜਿਵੇਂ ਕਹ ਲੋ ਮੌਲ ਰੋਡ ਫੋਰ ਬਾਲਪੁਰ ਪੈਲ ਆ ਸਭ ਬਾਲ ਮਤਲਬ ਬਾਲਪੁਰ ਸਭ ਬਾਦਲ ਸਰਕਾਰ ਹੀ ਦੇਣਾ ਹੈ ਬਾਲਪੁਰ ਸਮਾਜ ਨੂੰ ਇੱਕ ਸੁਧਾਰਨ ਦੀ ਬਹੁਤ ਲੋੜ ਹੈ ਆਪਾਂ ਕੋਈ ਕਾਂਗਰਸ ਬੰਨੇ ਵੀ ਨਹੀਂ ਜੋ ਤੁਸੀਂ ਜਾਣੋ ਬਾਲਪੁਰ ਜੋ ਬਿੱਟੂ ਚੱਠਾ ਦੇਖੋ ਅੱਜ ਤੱਕ ਜੋ ਵੀ ਜੋ ਵੀ ਤ੍ਰਿਪਤੀ ਨੂੰ ਦੇਣਾ ਹੈ ਮੇਨ ਪ੍ਰੋਜੈਕਟ ਦੀ ਬਾਦਲ ਸਾਹਿਬ ਦੀ ਹੈ ਤੇ ਅੱਗੇ ਵੀ ਲੈਂਦੇ ਰਵਾਂਗੇ ਮੇਨ ਮੇਨ ਬਾਲਪੁਰ ਸਮਾਜ ਨੂੰ ਇੱਕ ਇਹ ਦੇਣਾ ਹੈ ਤੁਹਾਡੇ ਦੇ ਵਿੱਚ ਮੇਨ ਹੈ ਜੀ ਜੋ ਹਸਪੀਟਲ ਬਣਿਆ ਉਹਦੀ ਅਪਡੇਸ਼ਨ 24 ਆਵਰ ਐਮਰਜੈਂਸੀ ਚਾਹੀਦੀ ਹੈ ਵੱਧ ਤੋਂ ਵੱਧ ਹਰ ਟਾਈਮ ਮੁਫਤ ਦਵਾਈਆਂ ਮੌਜੂਦ ਚਾਹੀਦੀਆਂ ਨੇ ਉਹਦੇ ਵਿੱਚ ਫਾਰ ਫਾਰ ਫਾਰਦਰ ਦੀ ਸਪੈਸ਼ਲਿਟੀ ਦਾ ਬੰਦਾ ਚਾਹੇ ਉਹ ਹੋਮੋਪੈਥਿਕ ਹੋਵੇ ਚਾਹੇ ਆਯੁਰਵੈਦਿਕ ਹੋਵੇ ਉਹ ਹਾਜ਼ਰ ਹੋਣਾ ਚਾਹੀਦਾ ਉਸੇ ਇਲਾਵਾ ਦਵਾਈਆਂ ਮੁਫਤ ਆਪਰੇਸ਼ਨ ਗਾਇਨੀ ਇਸ ਤਰ੍ਹਾਂ ਦੇ ਫੈਸਿਲਿਟੀ ਉਸੇਲਾਵਾ ਹੋਰ ਵੱਡੇ ਵੱਡੇ ਪ੍ਰੋਜੈਕਟ ਦੀ ਆਸ ਹੈ ਜੋ ਅਸੀਂ ਜਸਪਾਲ ਸਿੰਘ ਬਿੱਟੂ ਚੱਠਾ ਜੀ ਦੀ ਰੈਨਮਾਈਟ ਪੂਰੇ ਕਰਾਵਾਂਗੇ ਬਿੱਟੂ ਚੱਠਾ ਜਿੰਦਾਬਾਦ ਜਸਪਾਲ ਵਿੱਚ ਜੋ ਦੰਦ ਦੰਦ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਅਧਿਆਸੀ ਜੀ ਪਣ ਜੀਤੇ ਮਾ ਜੀ ਦੇਖੋ ਆਪ ਜੀ ਨੂੰ ਸ਼੍ਰੀ ਮਨਨ ਗੁਰਾ ਜੀ ਕਰੇ ਸਾਥਿਓ